ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਖਬਰ ਚੈਨਲ ਤੇ ਮੈਂ ਹਾਂ ਸੁਰਿੰਦਰ ਸਿੰਘ ਅੱਜ ਅਸੀਂ ਮੌਜੂਦ ਹਾਂ ਪਟਿਆਲਾ ਤੋਂ ਸਰਹੰਦ ਰੋਡ ਤੇ ਪਿੰਡ ਚਲੇਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਗਰੀਬ ਪਰਿਵਾਰ ਨਾਲ ਇੱਕ ਗਰੀਬ ਪਰਿਵਾਰ ਨਾਲ ਬਹੁਤ ਹੀ ਤਸ਼ੱਦਦ ਹੋਇਆ ਸੋ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸੋ ਜਿਵੇਂ بارش ਦੇ ਵਿੱਚ ਕੱਲ ਰਾਤ ਦੇਰ ਰਾਤ بارش ਦੇ ਵਿੱਚ ਜਿਵੇਂ ਇੱਕ ਗਰੀਬ ਪਰਿਵਾਰ ਦੀ ਘਰ ਦੀ ਛੱਤ ਸੋ so, अंदर ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਪਿੰਡ ਵਾਲਿਆਂ ਨਾਲ ਵੀ ਗੱਲ ਕਰਵਾਵਾਂਗੇ ਤੁਹਾਡੀ ਸੋ ਇਹ ਉਹ ਗਰੀਬ ਗਰੀਬ ਪਰਿਵਾਰ ਜੋ ਜਿਸ ਦਾ ਬੇਰ ਰਾਤ ਹਨੇਰੀ ਨਾਲ ਜੋ ਮਕਾਨ ਦੀਆਂ ਛੱਤਾਂ ਛੱਤਾਂ ਵੀ ਉੱਡ ਗਈਆਂ ਸਾਨੂੰ ਦਿਖਾ ਦਿੰਨੇ ਪਿੰਡ ਵਾਸੀ ਵੀ ਸਾਡੇ ਨਾਲ ਨੇ ਚਿਲਲਾ ਪਿੰਡ ਤੋਂ ਜਿਨ੍ਹਾਂ ਦੀ ਪਰਿਵਾਰ ਦੀ ਗਰੀਬ ਪਰਿਵਾਰ ਦੀ ਗਰੀਬ ਉਹ ਵੀ ਨਾਲ ਕਹਣਾ ਕਿ ਸਰਕਾਰ ਮਦਦ ਕਰੇ ਮਾੜੀ ਮੁੱਟੀ ਜੀ ਕੀ ਕਰਦੇ ਹੋ ਕਿ ਬਾਬਾ ਜੀ ਤੁਸੀਂ ਕੁਛ ਨਹੀਂ ਆ ਦੇਖ ਲੱਗੀ ਵੇਚ ਅੱਛਾ ਜੀ ਅੱਛਾ ਜੀ ਇਹ ਪਰੇਸ਼ਨ ਕਰਾਤਾ ਡਾਕਟਰਾਂ ਨੇ ਮੰਗਾ ਕਰਿਆ ਵੀ 25000 ਤੁਸੀਂ ਗਰੇ ਦੇਰ ਰਾਤ ਕਿਸ ਤਰ੍ਹਾਂ ਗਰੇ ਤੁਸੀਂ ਕਿੱਥੇ ਅੰਦਰ ਸੀਗੇ ਜਦੋਂ ਗਰੇ ਮੈਂ ਉਰੀ ਤਾਂ ਬਾਹਰ ਦਿਖਾ ਦਿਓ ਬਾਬਾ ਜੀ ਸੋ ਉਸ ਗਰੀਬ ਪਰਿਵਾਰ ਦੇ ਹਾਲਾਤ ਤੁਹਾਨੂੰ ਦਿਖਾ ਦਿੰਨੇ ਆ ਜੋ ਤੁਸੀਂ ਹਾਲਾਤ ਦੇਖ ਰਹੇ ਹੋ ਸਰਵਾਰ ਦੇ ਹਾਲਾਤ ਜੋ ਦੇਰ ਰਾਤ ਆਂਦੀ ਤੂਫਾਨ ਦੇ ਨਾਲ ਜੋ ਛੱਤਾਂ ਵੀ ਉੱਡ ਗਈਆਂ ਇੱਧਰ ਡੰਗਰਾਂ ਵਾਲਾ ਮੱਜਾ ਬੱਚਾਂ ਵਾਲਾ ਜੋ ਸੀਗਾ ਉਹ ਵੀ ਉਹਦੀ ਛੱਤ ਉੱਡ ਗਈ ਹੈ ਇੱਧਰ ਤੁਹਾਨੂੰ ਬਾਹਰ ਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਜੀ ਨੂੰ ਕਹਾਂਗਾ ਬਾਹਰ ਦੀ ਤਸਵੀਰ ਵੀ ਦਿਖਾ ਦਿਓ ਇਹ ਜੋ ਘਰ ਹੈ ਪਿੰਡ ਦੇ ਬਾਹਰ ਬਾਹਰ ਪਿਰਨੀ ਤੇ ਜੋ ਆਮ ਆਦਮੀ ਪਾਰਟੀ ਦੇ ਸਾਡੇ ਕੈਂਡੀਡੇਟ ਡਾਕਟਰ ਬਲਵੀਰ ਸਿੰਘ ਨੂੰ ਬੇਨਤੀ ਆ ਜੋ ਇਸ ਪਰਿਵਾਰ ਦੀ ਬਾਹਵ ਵੀ ਫੜੀ ਜਾਵੇ ਸੋ ਇਸ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਾਵਾਂਗੇ ਤੁਹਾਡੀ ਸੋ ਇਸ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਾਵਾਂਗੇ ਤੁਹਾਡੀ ਸੋ ਵੀਰ ਜੀ ਤੁਸੀਂ ਕੀ ਕਹੋਗੇ ਬਾਕੀ ਪੱਲੇ ਤਾਂ ਹੁਣ ਕੋਈ ਸਹੈ ਨਹੀਂ ਜੀ ਸੋ ਸੋ ਸਰਕਾਰ ਸਹਾਈਤਾ ਕਰੇ ਮਾਤਾ ਜੀ ਜੋ ਤੁਸੀਂ ਇਹ ਤੁਹਾਡੇ ਨਾਲ ਹੋਇਆ ਜੋ ਤੁਸੀਂ ਕੀ ਜੋ ਐਮਐਲਏ ਸਿੰਘ ਆਮ ਆਦਮੀ ਪਾਰਟੀ ਦੇ ਨੇ ਕੁਝ ਨਹੀਂ ਬਣਦਾ ਜੀ ਨੇ ਤੁਹਾਡੀ ਇਹ ਮਦਦ ਕਰਵਾ ਦਿੱਤੀ ਜਾਵੇ ਜੇ ਸਰਕਾਰ ਕਰ ਲੇ ਹਾਂਜੀ ਕਰਵਾ ਦੇ ਹਾਂਜੀ ਠੀਕ ਹੈ ਜੀ ਸੋ ਸਾਡੀ ਹੋਰ ਵੀਰਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗਾ ਪਿੰਡ ਦੇ ਨਾਲ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਕੀ ਨਾਮ ਹੈ ਤੁਹਾਡਾ ਜੀ ਪਾਜੀ ਗੁਰਪ੍ਰੀਤ ਜੀ ਆਈਆ ਗੋਟੇ ਤੇ ਮੈਡੀਕਲ ਨਹੀਂ ਜਾਇਆ ਜਾਂਦਾ ਸਭ ਨੂੰ ਬੇਨਤੀ ਹੈ ਜਿੰਨੀ ਮਦਦ ਕੀਤੀ ਜਾਵੇ ਜੀ ਸੋ ਪਰਿਵਾਰ ਦੇ ਤੁਸੀਂ ਆ ਜੀ ਹਾਂ ਚਲਾਲੇ ਪਿੰਡ ਹਾਂਜੀ ਬਾਬਾ ਜੀ ਤੁਸੀਂ ਕੀ ਕਹੋਗੇ ਜੋ ਗਰੀਬ ਪਰਿਵਾਰ ਦੇ ਨਾਲ ਇਹ ਗਰੀਬ ਪਰਿਵਾਰ ਨਾਲ ਪਰਮਾਤਮਾ ਧੋਖਾ ਬੜਾ ਕਰਿਆ ਜੀ ਇਹਦੇ ਨਾ ਦਾ ਘਰ ਵਾਲੀ ਕਮਾਉਣ ਵਾਲੀ ਆ ਘਰ ਵਾਲਾ ਕਮਾਉਣ ਵਾਲਾ ਜੀ ਦੋਵੇਂ ਕੰਡ ਜਿਹੜਾ ਮਾੜਾ ਮੋਟਾ ਜੀ ਕਰਿਆ ਸੀ ਗਿਆ ਇਹਨਾਂ ਦਾ ਜਗਾੜ ਗਿਆ ਉੱਡ ਗਿਆ ਬੱਸ ਹੋਰ ਕੀ ਕਹੀ ਇਹਨਾਂ ਦਾ ਤਾਂ ਕੁਝ ਦੇ ਕੀ ਗੋਹਰ ਵੀ ਗੱਲਬਾਤ ਕਰਾਈ ਪਿੰਡ ਦੇ ਨੌਜਵਾਨ ਵੀਰ ਜੀ ਕੀ ਕਹੋਗੇ ਤੁਸੀਂ ਮਦਦੀ ਗੁਹਾਰ ਮਦਦ ਇਹ ਲੋਨ ਲੈ ਕੇ ਪਾਇਆ ਵਿਚਾਰੇ ਨੇ ਜੀ 60 ਹਜ਼ਾਰ ਦਾ ਲੋਨ ਕਰਾਇਆ ਇੱਕ ਪੰਨੇ ਦਾ ਲੋਨ ਕਰਾਇਆ ਆ ਲੋਨ ਕਰਾ ਕੇ ਪਾਇਆ ਤਾਂ ਵੇ ਗਿਰ ਗਿਆ ਜੀ ਜੀ ਬਸ ਇਹਨੂੰ ਆ ਮਾਅਵਜ਼ਾ ਮਿਲਣਾ सो इस गरीब ਪਰਿਵਾਰ ਦੇ ਦੀ ਮਦਦ ਕੀਤੀ ਜਾਵੇ ਸੋ ਤਾਂ ਕਿ ਆਉਣ ਵਾਲੇ ਪਰਿਵਾਰ ਦੇ ਵਿੱਚ ਜੋ ਸੁਖਾਵਾਂ ਮਾਹੌਲ ਬਣ ਸਕੇ ਸੋ ਦੇਖਦੇ ਰਹੋ ਪੰਜਾਬ ਟੀਵੀ ਧੰਨਵਾਦ ਜੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਹੋਰ ਚਲੇਲਾ ਪਿੰਡ ਦੇ ਉਸ ਗਰੀਬ ਪਰਿਵਾਰ ਦੀਆਂ ਜਿੱਥੇ ਦੇਰ ਰਾਤ ਜੋ ਮੀਂਹ ਦੀ ਹਨੇਰੀ ਦੇ ਕਾਰਨ ਜੋ ਛੱਤਾਂ ਗਿਰੀਆਂ ਨੇ ਛੱਤਾਂ ਉੱਡੀਆਂ ਨੇ ਤੁਹਾਨੂੰ ਪਰਿਵਾਰ ਨਾਲ ਗੱਲਬਾਤ ਵੀ ਕਰਾਵਾਂਗੇ ਜਿੱਥੇ ਆਮ ਪਰਿਵਾਰ ਗਰੀਬ ਪਰਿਵਾਰ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਇਹ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜੋ ਮਜ਼ਦੂਰ ਪਰਿਵਾਰ ਆ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਤੁਹਾਡੀ ਸੋ ਪਿੰਡ ਦੇ ਮੋਹਤਵਾਰ ਸੱਜਣ ਵੀਰੇ ਸੋ ਬਾਹਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸੋ ਇਹ ਗਰੀਬ ਪਰਿਵਾਰ ਜੋ ਲੈਂਟਰ ਗਿਰਨ ਨਾਲ ਸੋ ਜੋ ਲੈਂਟਰ ਗਿਰਨ ਨਾਲ ਸੋ ਤਸਵੀਰਾਂ ਵੀਰ ਨੂੰ ਕਹਾਂਗੇ ਜੋ ਇਹ ਉੱਪਰ ਉੱਪਰ ਦੀਆਂ ਤਸਵੀਰਾਂ ਵੀ ਦਿਖਾ ਦਿੱਤੀਆਂ ਨੇ ਜੋ ਛੱਤ ਦਾ ਹਾਲ ਤੁਸੀਂ ਦੇਖ ਸਕਦੇ ਹੋ ਛੱਤ ਤੇ ਪਰ ਖੱਟੇ ਉੱਡ ਚੁੱਕੇ ਨੇ ਇੱਕ ਤਰਪਾਲ ਦੇ ਸਹਾਰੇ ਹੀ ਜੋ ਇਹ ਪਰਿਵਾਰ ਜੋ ਗਰੀਬ ਪਰਿਵਾਰ ਆ ਸੋ ਇਹ ਆਪਣਾ ਵਾਸਤਾ ਕਰ ਰਿਹਾ ਸੋ ਇਹ ਪਰਿਵਾਰ ਦੇ ਜੀ ਨੇ अच्छा जी हां जसमीर मेरे नाम जी घर मेरा सदा ही होया बा जी मुंडे दे में तीन काम बणदा एक्सीडेंट कई बारी हो लिया कुछ नहीं करन जोगा गुरु जी मैं कल्ली दिहाड़े मेरी टी बारच बैठीया विधवा होई आदमी ओदा मुख चोने हो तू मैं जी मेरा हां जी मेरे घर पाओ जी मदद करो मेरी मदद करो मैं बहुत गरीब जी, जी, मैं कल्ली दिहाड़ी करके मैं अपने की, की कर दियो ਤੁਸੀਂ ਕੀ ਕੰਮ ਕਰਦੇ ਹੋ ਬਸ ਜੀ ਮੈਂ ਦਿਹਾੜੀ ਜੋਤਾ ਕਰਦੀ ਆ ਮੈਂ ਕੁਛ ਨਹੀਂ ਮਿੱਤੇ ਬਣਦਾ ਮੈਂ ਵੀ ਸਿਆਣੀ ਹੋ ਗਈ ਜੀ ਹੁਣ ਮੈਂ ਵੀ ਬਜ਼ੁਰਗ ਹੋਈ ਬਿਆ ਧੀ ਮੇਰੀ ਪੰਜ ਬਰਸੀ ਦੋ ਚਾਂ ਲੈ ਕੇ ਮੇਰੇ ਬਾਹਰ ਚ ਬੈਠੀ ਆ ਇਹਦੇ दो ਬੱਚੇ ਆ ਉਹਦੇ ਉਹ ਆਦਮੀ ਗਵਰੀ ਜਾਨ ਮੁੱਕ ਗਿਆ ਤਾਂ ਨਾ ਉਹਦਾ ਘਰ ਨਾ मैं में सरकार ਮੈਂ ਸਰਕਾਰ ਮੁਰੇ ਅਸੀਂ ਬੇਨਤੀ ਕਰਦੀਆਂ ਵੀ ਮੇਰਾ ਮਦਦ ਕਰੋ ਜੀ ਮੇਰੀ ਤੇਰੀ ਮਦਦ ਕਰੋ ਜੀ ਸੋ ਇਹਨਾਂ ਪੇਸ ਪਰਿਵਾਰ ਦਾ ਜੋ ਸਾਡੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਡਾਕਟਰ ਬਲਵੀਰ ਸਿੰਘ ਜੋ ਪਟਿਆਲਾ ਦਿਹਾਤੀ ਤੋਂ ਸੋ ਉਹ ਉਮੀਦਵਾਰ ਨੇ ਸੋ ਉਹਨਾਂ ਨੂੰ ਅਸੀਂ ਪੂਰ ਜੋਰ ਉਹਨਾਂ ਦੀ ਹੱਥ ਬੰਨ ਕੇ ਬੇਨਤੀ ਇਹ ਕਰਦੇ ਆਂ ਜੋ ਇਸ ਪਰਿਵਾਰ ਦੀ ਇਸ ਗਰੀਬ ਪਰਿਵਾਰ ਦੀ ਮਦਦ ਲੈਂਟਰ ਦੇ ਪਰਖ ਚੇੜ ਚੁੱਕੇ ਹਨ ਸੋ ਇਹ ਭੈਣ ਜੋ ਮਾਤਾ ਜੀ ਦੱਸਣ ਚ ਆ ਰਿਹਾ ਮੈਂ ਮਾਤਾ ਜੀ ਇਹ ਬੈਠੇ ਨੇ ਭੈਣ ਹੋਣੀ ਭੈਣ ਵੀ ਬੈਠੀ ਹੈ ਅੰਦਰ ਦੇ ਹਾਲਾਤ ਵੀ ਤੁਹਾਨੂੰ ਦਿਖਾ ਦਿੰਨੇ ਆ ਵੀਰੇ ਅੰਦਰ ਦੇ ਹਾਲਾਤ ਦਿਖਾ ਦਿਓ ਇੱਕ ਵਾਰੀ ਅੰਦਰ ਦੇ ਹਾਲਾਤ ਤੁਹਾਨੂੰ ਦਿਖਾ ਦਿੰਨੇ ਆ ਸੋ ਇਹ ਤਸਵੀਰਾਂ ਦੇਖੋ ਅੰਦਰ ਦੀਆਂ ਰਸੋਈ ਦੀਆਂ ਜੋ ਗਰੀਬ ਪਰਿਵਾਰ ਨੂੰ ਜਿਸ ਨੂੰ ਲੋੜ ਹੈ ਜ਼ਰੂਰਤ ਹੈ ਜ਼ਰੂਰਤਮੰਦ ਦੀ ਮਦਦ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਜੋ ਸਾਡੇ ਐਮ ਐਲ ਏ ਸਹਿਬਾਨ ਨੇ ਡਾਕਟਰ ਬਲਵੀਰ ਸੋ ਉਹ ਕਿਰਪਾ ਕਰਕੇ ਇਸ ਵੱਲ ਧਿਆਨ ਦਿੱਤਾ ਜਾਵੇ ਸੋ ਗਰੀਬ ਪਰਿਵਾਰ ਦੀ ਜੋ ਕਿ ਮਦਦ ਹੋ ਸਕੇ ਸੋ ਤੁਸੀਂ ਤਸਵੀਰਾਂ ਇਹ ਤੁਸੀਂ ਦੇਖ ਰਹੇ ਸੀਗੇ ਤਸਵੀਰਾਂ ਪਿੰਡ ਚਲੈਲਾ ਪਿੰਡ ਚਲੈਲੇ ਤੋਂ ਜਿੱਥੇ ਪਟਿਆਲਾ ਤੋਂ ਸਰਹੰਦ ਰੋਡ ਦੇ ਉੱਪਰ ਸਥਿਤ ਚਲੈਲਾ ਪਿੰਡ ਜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਜੋ ਗਰੀਬ ਪਰਿਵਾਰ ਦੀ ਇਹ ਮਦਦ ਕੀਤੀ ਜਾਵੇ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਦੇ ਬਣੇ ਰਹੋ ਪੰਜਾਬ ਟੀਵੀ ਖਬਰ ਚੈਨਲ ਦੇ ਨਾਲ ਧੰਨਵਾਦ